तो ਜੀ ਕਾ का ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਆਂ ਫਤਿਹਗੜ ਸਾਹਿਬ ਦੇ ਦੀਵਾਨ ਟੋਡਰਮਲ ਹਾਲ ਦੇ ਵਿੱਚ ਜਿੱਥੇ ਕਿ ਸ਼ਹੀਦ ਦੀਪ ਸਿੰਘ ਸਿੱਧੂ ਦੇ ਅੰਤਿਮ ਅਰਦਾਸ ਦੇ ਵਿੱਚ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆ ਰਹੀਆਂ ਨੇ असी ਤੁਹਾਡੀ ਗੱਲਬਾਤ ਵੀ ਕਰਾਵਾਂਗਾ सरदार संदीप सिंह सिद्धू जो के इनारी अंतिम विलास दे दा जो लंगर है 11 दा लंगर भी लगाया गया है वीर जी वाहेगुरु की फतेह जी 11 दा लंगर लगाया गया है अंतिम विलास बाबा दीप सिंह लगा देखो जी ਡਿਵਰਸਿਟੀ ਹੈ है ਚ ਡਿਵਰਸਿਟੀ डिवर्सिटी है ਕਿ ਉਰੇ ਹਰੇਕ ਕਮਿਊਨਿਟੀ ਦਾ ਪੇਪਰ ਰਹਿ ਰਿਆ ਹੈ ਆਪਾਂ ਦੇਖੋ ਜੀ ਮੈਸੇਜ ਹੈ ਇੱਕ ਵਧੀਆ ਕਿ ਸਿੰਕ ਸਲਜੋ ਜੋ ਵੀ ਦੀਪ ਬਾਈ ਦੀ ਸੋਚ ਸੀਗੀ ਉਹ चलो ही क्योंकि ਆਪਾਂ बहुत ਬਹੁਤ है कि ਕਿ ਆਪਾਂ ਨੂੰ ਬਾਣੀ ਨਾਲ ਜੁੜਨ ਦਾ ਹੈ ਕਿਉਂਕਿ ਆਪਾਂ ਨੂੰ ਉਹਨਾਂ ਤੋਂ ਪ੍ਰੇਰਿਤ ਹੋਣ ਦਾ ਹੈ ਜੋ ਵੀ ਹੈ ਚਲੋ ਮਕਾਲਪੁਰ ਖਮਾਰੇ ਨੇ ਸੇਵਾ ਲਾਈ ਹੈ ਜੀ ਵਾਈਲ ਦੇ ਕਾਸਾ ਵਾਈਨ ਜੀ ਦੇ ਪਤੇ ਹ ਸਿੱਖੋ ਜੀ ਦੀ ਜਿੰਦਗੀ ਉਹ ਵੀ ਮਾਤਾ ਸੁਭਾਸ਼ਗੜ੍ਹ ਦਾ ਕੰਮ ਜਿਵਾਵਰਦੀ ਨੋਬਾ ਪਤੇ ਉਹ ਅੱਜ ਅੰਤਿਮ ਅਰਦਾਸ ਦੀਪ ਸਿੰਘ ਨੂੰ ਜੋ ਸੱਚ ਦੀ ਰਾਤ ਦੀ ਕੰਦਿਆ ਸੀ ਅਸਲੀ ਰਾਤ ਤੇ ਪਰ ਉਹਨੂੰ ਸਰਕਾਰਾਂ ਨੇ ਸਰਕਾਰਾਂ ਨੇ ਉਹਨੂੰ ਬੰਦ ਕਰਨ ਦੀ ਵਜੋਂ ਬੰਦ ਕਰ ਦਿੱਤੀ ਆ ਤੋਂ ਸੋਸ਼ਲ ਸੰਘ ਤੋਂ ਪਾਰੀ ਜੁੜਦਾ ਲੱਖਾਂ ਜੁਦਾ ਦੇ ਤੇ ਚੜ੍ਹ ਕੇ ਜੋ ਦੀਪ ਸਿੱਧੂ ਲਾਗੇ ਗਿਆ ਜਿਲੇ ਵਾਲੀ ਹਾਂਜੀ ਦੇਖੋ ਜੀ ਆਪਣੀਆਂ ਸਰਕਾਰਾਂ ਦਾ ਹਮੇਸ਼ਾ ਅੱਜ ਤੋਂ ਨਹੀਂ ਹਮੇਸ਼ਾ ਬੇਈਮਾਨ ਰਿਹਾ ਹੈ ਯਾਨੀ ਉਨ੍ਹਾਂ ਨੇ ਹਮੇਸ਼ਾ ਸਹਿਤ ਕੋਸ਼ਿਸ਼ ਕੀਤੀਆਂ ਪਰ ਆਪਣੇ ਸਹਿਤ ਨੂੰ ਕਦੇ ਖਾਤਮਾ ਇਹ ਬਾਤੀ ਜਾਲੂ ਦੀ ਬਾਤਿਕਾ ਮਾਜਰੇ ਦਾ ਸਾਰਾ ਪ੍ਰਕਾਰ ਆ ਰਿਹਾ ਹੈ ਯਾਨੀ ਵਾਕੀ ਸੰਗਤ ਕੋਟ ਕੋਟ ਪਰ ਨਾਮ ਬੇਟਾ ਦੀਪ ਸੱਜੂ ਜੀ ਅਸੀਂ ਨਹੀਂ ਦੇ ਸਕਦੇ ਉਹਨਾਂ ਨੇ ਚਲੋ ਜੋ ਪੱਤੀ ਦਿੱਤਾ ਸਾਡੇ ਨੇ ਕੀਤਾ ਪਰ ਉਹਨਾਂ ਦਾ ਘਟਾ ਕਲੀਜੈਂਸੀ ਵਿੱਚ ਪੂਰਨ ਨਹੀਂ ਹੋਣਾ ਕਿਤੋਂ ਬਸ ਮੇਟੋ ਘਾਟ ਨਹੀਂ ਹੋ ਰਿਹਾ ਉਹ ਸਾਡੇ ਨਾਲ ਹੋਰ ਦੀ ਵੀ ਮੌਜੂਦ ਹੈ ਪੀਸੀਜੀ ਬਾਰੇ ਵੀ ਸਰਕਾਰ ਦਾ ਬਾਈ ਬਣੇਗਾ ਉਹ ਜੋ ਉਹਨਾਂ ਦਾ ਕੋਈ ਵਾਈਟ ਹੈ ਜਿਹੜਾ ਉਹਨਾਂ ਨੂੰ ਲੱਗਦਾ ਹੈ ਆਪਾਂ ਦਾ ਪਾਸਾ ਆਪਾਂ ਦਾ ਉਹ ਬੀਬੀ ਜੇ ਦਾਵਾ ਕਰਦਾ ਹਰ ਕੋਈ ਮਾਨ ਮੰਨਦੇ ਨੇ ਉਹ ਹੋਰ ਕਿ ਨਹੀਂ ਜਾਰੇ ਜੀ ਜਵਾਨ ਨੂੰ ਤਾਂ ਮੰਨਦਾ ਹੋ ਸਾਡੇ ਜੀਵਨ ਸਾਡੇ ਬੱਚੇ ਆਉਣ ਵਾਲੇ ਸਾਡੀਆਂ ਪੀੜੀਆਂ ਦੇ ਸੁਧਾਰ ਕੋ ਸਾਡੇ ਸਾਡੇ ਜਿਹੜੀਆਂ ਨੂੰ ਰੋਕ ਲਈ ਸਾਡੇ ਤੇ ਸੈਂਸ ਜੀ ਰਾਤ ਅਜਿਵੇਂ ਸੈਂਸ ਨੂੰ ਰੋਕ ਲਈ ਸੀ ਕਰਦੇ ਜਿਹੜੀ ਸਾਡੀ ਜਵਾਨੀ ਬਾਰਤੀ ਆ ਇਹ ਨਾ ਜਿੱਤਾਂ ਨਾ ਪਤਾ ਕਿ ਕਿ ਸਿੱਖਿਆ ਅਸੀਂ ਹਾਲੇ ਵੀ ਸੇਕਦੇ ਆਉਂਦੇ ਆ ਅਸੀਂ ਹਾਲੇ ਵੀ ਸੇਕਦੇ ਆ ਉਹ ਦੇਖੀ ਪਹਿਲਾਂ ਆਪਣੇ ਹੀ ਆਪਣੇ ਹੀ ਲੋਕਾਂ ਨੇ ਆਪਣੀ ਸੰਗਤ ਨੇ ਟੈਗ ਲਗਾਏ ਹੁਣ ਮਤਲਬ ਕਿੰਨੇ ਕਿਤਰੇ ਕਿ ਲਾਭ ਚਲਾਇਆ ਸੀ ਪਿੰਡ ਰਾਣੇ ਕਿੰਨਾ ਕੁ ਚਲਾਇਆ ਸੀ ਇਹ ਸਰਕਾਰਾਂ ਹੀ ਜੋ ਵਗੜਦੀਆਂ ਵਗੜਦੀਆਂ ਆਪਾਂ ਲੋਕ ਇੱਥੇ ਤੇ ਮਗਰ ਲੱਗ ਜਾਂਦੇ ਆ ਪਰ ਨਹੀਂ ਆਪਾਂ ਨੂੰ ਆਉਣ ਵਾਲੀ ਬੱਚਿਆਂ ਨੂੰ ਫੜਿਆ ਗੋ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਜੀ ਭੈਣਾਂ ਨੂੰ ਬੱਚਿਆਂ ਨੂੰ ਕਿ ਇਹਨਾਂ ਵਿੱਚੋਂ ਉਹ ਆਪਣੇ ਹੱਥ ਨਿਕਲ ਨਹੀਂ। ਕਿ ਅੱਜ ਮੈਨੂੰ ਬੜਾ ਦੁੱਖ ਹੋ ਰਿਹਾ। ਇੱਕ ਹੋ ਗਏ। ਸਾਰਿਆਂ ਨੇ ਅੱਜ ਆਪ ਮੋਟੇ ਤੇ ਮਾਤਾ ਦੇ ਆ ਕਿ ਸਾਰੇ ਮਾਂ ਦੇ ਪੁੱਤਾਂ ਦੇ ਸਾਰੀਆਂ ਦੀਪ ਚੁਕੂਆਂ ਮਾਤਾ, ਭੈਣਾ, ਤੇ ਸਾਰੇ ਵੀਰ ਉਹਦੇ। ਕਿਰਬਾਣੀ ਨੂੰ ਸੇਵਿਖਣ ਵਾਸਤੇ ਅੱਜ ਆਏ। ਉਹਨਾਂ ਦੀ ਜਾਤ ਨੂੰ ਮੁੱਖੀ ਕਰਨ ਵਾਸਤੇ। ਦੇ ਵੀ ਬਚੂਗੇ ਵੀ ਵੀ ਆਪਾਂ ਆਪੂ ਕੁਵੀ ਹੋ ਗਏ ਨੇ ਕੋਸ਼ਿਸ਼ ਕੀਤੀ ਜਾਂਦੀ ਹੈ ਜਵਾਲਾ ਮੁਚੀ ਕਦੇ ਤੇ 파ਕਮਾਨ ਖਤਮ ਅੱਜ ਇੱਕ ਦੀਪ ਸਿੱਧੂ ਮਰਿਆ ਪਤਾ ਨਹੀਂ ਉਹਨੇ ਸਰ ਸਭ ਤੋਂ ਪਹਿਲਾਂ ਤਾਂ ਇਹਨਾਂ ਲੋਕਾਂ ਦਾ ਜज्ਬਾ ਹੀ ਦੇਖ ਕੇ ਸੀ ਬਹੁਤ ਹੈਰਾਨ ਆ ਕਿ ਇਸ ਮੌਕੇ ਦੇ ਵਿੱਚ ਖੂਨਦਾਨ ਕਰ ਰਹੇ ਇਨਸਾਨੀਅਤ ਦੀ ਸੇਵਾ ਕਰ ਰਹੇ ਤਾਂ ਮੈਂ ਇਹੀ ਕਹੂੰਗਾ ਇਸ ਤੋਂ ਵੱਡੀ ਸ਼ਰਧਾਂਜਲੀ ਕੋਈ ਹੋ ਨਹੀਂ ਸਕਦੀ ਕਿ ਕਿਸ ਦੀ ਜਾਨ ਬਚਾ ਕੇ ਮਤਲਬ ਇਹ ਸੋਚ ਨੂੰ ਇਸ ਸੋਚ ਨੂੰ ਸਲਾਮ ਹੈ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਅੱਜ ਕਿਸੇ ਦੀ ਜਾਨ सो ਤੁਸੋਂ ਨੂੰ ਲੱਗਦਾ ਜੋ ਮਤਲਬ ਇੰਨੀ ਆ ਭਾਰੀ ਹਜੂਮ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਨੌਜਵਾਨ ਬਜ਼ੁਰਗ ਬੀਬੀਆਂ ਆ ਰਹੀਆਂ ਨੇ ਸੋ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਕੱਲ ਤੋਂ ਬਾਅਦ ਭੁੱਲ ਜਾਣਗੇ ਜਾਂ ਜੋ ਜਾਂ ਦੀਪ ਸਿੱਧੂ ਚਣਕ ਲਾ ਕੇ ਗਿਆ ਹੈ ਜੀ ਸੋ ਨਹੀਂ ਭੁੱਲਦੇ ਸਰ ਇਹਨਾਂ ਲੋਕਾਂ ਦੀ ਸੋਚ ਬਹੁਤ ਜ਼ਿਆਦਾ ਡਿਫਰੈਂਟ ਹੈ ਜਿਹੜੇ ਲੋਕ ਸਮਾਜ ਦੇ ਨਹੀਂ ਸੋਚਦੇ ਨਾ ਇਹ ਲੋਕ ਬਹੁਤ ਘੱਟ ਹੁੰਦੇ ਪਰ ਉਰੇ ਦੇਖ ਕੇ ਲੋਕਾਂ ਦਾ ਐਦਾਂ ਲੱਗਦਾ ਕਿ ਇੰਨੀ ਇਨਸਾਨੀਅਤ ਕਿਸੇ ਦੇ ਵਿੱਚ ਦੇਖੀ ਨਹੀਂ ਗਈ ਕਿ ਲੋਕ ਆਪਣੇ ਆਪ ਆ ਰਹੇ ਇਹ ਸੋਚ ਨਹੀਂ ਸਲਾਮ ਕਰਨਾ ਚਾਹਾਂਗਾ ਕਿਉਂਕਿ ਮੈਨੂੰ ਵੀ ਬਹੁਤ ਇਨਸਪਾਇਰ ਹੋਇਆ ਮੈਂ ਆਪ ਕਿਉਂਕਿ ਮੈਨੂੰ ਇਸ ਚੀਜ਼ ਬਾਰੇ ਇੰਨੀ ਨੌਲੇਜ ਨਹੀਂ ਦੀਪਰ ਮੈਂ ਹੋਰੇ ਆ ਕੇ ਨਾਮ ਪਾਪਾ ਜੀ ਜੀ ਇਹ ਸਨ ਸਾਡੇ ਨਾਲ ਪਟਿਆਲਾ ਤੋਂ ਜੋ ਫੂਨਦਨ ਕੈਂਪ ਲਗਾਇਆ ਜੀ ਹੋਰ ਵੀ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦਾ ਪ੍ਰਧਾਨ ਹੈ ਜੀ ਆਪਾਂ ਖੋਨਦਾਨ ਕੈਂਪ ਲਾਇਆ ਵਾ ਪਿੰਡ ਚਾਪੜਾ ਹਲਕਾ ਕਨੌਰ ਹੈ ਹੋਰ ਬਾਬਾ ਜੀ ਕੀ ਕਹੋਗੇ ਜੋ ਦੀਪ ਸਿੱਧੂ ਅੰਤਿਮ ਅਰਦਾਸ ਦੇ ਵਿੱਚ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਪਹੁੰਚੇ ਸੰਦਕਾ ਕੀ ਕਹੋਗੇ ਤੁਸੀਂ ਦੀਪ ਮਤਲਬ ਉਹਦੇ ਬਾਰੇ ਆਪਾਂ ਜਿੰਨਾ ਕਹਿ ਦੀ ਉਹਨਾਂ ਤੁਹਾਡਾ ਦੇਵ ਜੀ ਤੋਂ ਹੋਰ ਵੀ ਤੁਹਾਡੇ ਵੀਰਾਂ ਨਾਲ ਗੱਲ ਕਰਾਵਾਂਗੇ ਆ ਵੀਰ ਨੂੰ ਕਮਾਂਗੇ ਔਰ ਜੋ ਖੂਨਦਾਨ ਦੇ ਨੇ ਅੱਜ ਹੋਇਆ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਦੀਪ ਸਿੱਧੂ ਕੱਲਾ ਹੁਣ ਇੱਕ ਪਰਿਵਾਰ ਦਾ ਨਹੀਂ ਸੀ ਸਾਰੀ ਕੌਮ ਦਾ ਸੀ ਉਹਦੇ ਜਾਣ ਦਾ ਦੁੱਖ ਇੱਕ ਪਰਿਵਾਰ ਨੂੰ ਨਹੀਂ ਹੈਗਾ ਪੂਰੀ ਕੌਮ ਨੂੰ ਆ ਚਾਹੀਏ ਕਿ ਅਸੀਂ ਪਹੁੰਚ ਸਕੇ ਹਾਂ ਕਿ ਸਾਡੇ ਤੇ ਸਾਡੇ ਕੋਲ ਟਾਈਮ ਸੀ ਗੁਰੂ ਸਾਹਿਬ ਜੀ ਸਾਡੇ ਤੇ ਮਿਹਰ ਹੋਈ ਜਿਹੜੇ ਪਹੁੰਚ ਨਹੀਂ ਸਕੇ ਦਿਲ ਤਾਂ ਉਹਨਾਂ ਦੇ ਅੰਤਿਮ ਅਰਦਾਸ ਤੋਂ ਬਾਅਦ ਜੋ ਤੁਸੀਂ ਨਿਸ਼ਾਨ ਸਾਹਿਬ ਲਹਿਰਾਏ ਜਾ ਰਹੇ ਨੇ ਸੋ ਸੰਗਤਾਂ ਦਾ ਪਾਰੀ ਹجوم ਲੱਖਾਂ ਦੀ ਤਦਾਰ ਦੇ ਵਿੱਚ ਸੰਗਤਾਂ ਪਹੁੰਚਿਆ ਨੇ ਇਸ ਤੋਂ ਬਾਅਦ ਇਸ ਦੀ ਚਣਕ ਜੋ ਲਾ ਕੇ ਗਿਆ ਸੱਚ ਦੀ ਚਣਕ ਨੂੰ ਲੱਖਾਂ ਹਜ਼ਾਰਾਂ ਦੀਪ ਸਦੋ ਮੈਂ ਇੱਕ ਵੀਡੀਓ ਦੇਖੀ ਸੀ ਵੀਰੇ ਦੀ ਐਂਡ ਵਾਲੇ ਟਾਈਮ ਤੇ ਇੱਕ ਵੀਡੀਓ ਆਈ ਸੀ ਹਿਜਾਬ ਨੂੰ ਜੋ ਬੈਨ ਨੇ ਕਰ ਦੇ ਚੁੰਨੀਆਂ ਤਾਂ ਉਹ ਆਣਗੇ ਚੁੰਨੀਆਂ ਤੋਂ ਬਾਅਦ ਉਹ ਹੱਥ ਪੱਗਾਂ ਨੂੰ ਉਹ ਪਾਉਣਗੇ ਤੇ ਉਹੀ ਗੱਲ ਅੱਜ ਹੋ ਰਹੀ ਹੈ ਅੱਜ ਸਵੇਰੇ ਇੱਕ ਖਬਰ ਆ ਰਹੀ ਸੀ ਕਿ ਬੈਂਗਲੌਰ قال یہ ہے کہ وہی گلا پہلے کر رہا سی اپاں نے اودوں نہیں سمجھیا سکھ قوم دی تراش دی اے کہ کسے بندے دے چلے جان توں بعد اپا او دا مول پاونے ہاں تے ਦੀਪ ਸਿੱਧੂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਆਏ ਹੋ ਗਰਦਾਸਪੁਰ ਤੋਂ ਕੀ ਲੱਗਦਾ ਤੁਹਾਨੂੰ ਮਤਲਬ ਜੋ ਲੱਖਾਂ ਦੀ ਧਾਰ ਦੇ ਵਿੱਚ ਇੱਥੇ ਨਮਸਤਕ ਹੋਣ ਵਾਸਤੇ ਆਏ ਨੇ ਵੀਰ ਜੀ ਇਹ ਗੱਲ ਇਸ ਤਰ੍ਹਾਂ ਵੀ ਜਿੰਨੇ ਵੀ ਲੋਕ ਇੱਥੇ ਆਏ ਨੇ ਉਹ ਸਹੀ तरीके ਦੇ ਨਾਲ ਜਿਹੜੀ ਸਿੱਖ ਕੌਮ ਵਾਸਤੇ ਜਿਹੜੇ ਹੱਕਾਂ ਵਾਸਤੇ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਕਿਸਾਨੀ ਸੰਘਰਸ਼ ਤੋਂ ਲੈ ਕੇ ਮੈਂ ਸਮਝਣਾ 15 ਤਰੀਕ ਨੂੰ ਉਹਨਾਂ ਦੀ ਮੌਤ ਹੋਈ ਆ ਸੋ ਉਸ ਵੀਰ ਦਾ ਜਿਹੜਾ ਦਰਦ ਹੀ ਸਿੱਖੀ ਪ੍ਰਤੀ ਸਿੱਖੀ ਫਲਸਫੇ ਪ੍ਰਤੀ ਉਹਨੇ ਉਸਨੇ ਹਮੇਸ਼ਾ ਹੋਂਦ ਦੀ ਗੱਲ ਕੀਤੀ ਆ ਨਸਲਾਂ ਦੀ ਗੱਲ ਕੀਤੀ ਆ ਫਸਲਾਂ ਦੀ ਕੋਸ਼ ਚੰਗਾ करना ਚਾਹੁੰਦਾ ਜਾਂ ਆਪਣੀ ਆਵਾਜ਼ ਨੂੰ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦਾ ਵਾ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਉਹਨੂੰ ਹਮੇਸ਼ਾ ਇਹੋ ਜਿਹੇ ਇਨਾਮ ਮਿਲੇ ਨੇ ਸਾਡਾ ਸਿੱਖ ਇਤਿਹਾਸ ਪੁਰਾਤਨ ਇਤਿਹਾਸ ਹੈ ਜਦੋਂ-ਜਦੋਂ ਵੀ ਕਿਤੇ ਜਿਸ ਵੀ ਜੋਧੇ ਸੂਰਬੀਰ ਨੇ ਜਾਂ ਸਾਡੇ ਗੁਰੂਆਂ ਦੀ ਗੱਲ ਕਰੀਏ ਜਦੋਂ ਵੀ ਉਹਨਾਂ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਵਾ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਤਾਂ ਹਮੇਸ਼ਾ ਇਤ ਦੁਨੀਆ ਤੋਂ ਰੁਕਸਤ ਕਰ गया और मैं ਮੈਂ ਇਹ ਕਹਿਣਾ ਇਹ ਇੱਕ ਇਸ ਦੇਸ਼ ਚ ਘੜਿਆ ਸਿਸਟਮ ਦੇ ਕਾਰਨ ਜਿਹੜੀ ਅਸੀਂ ਆਪਣੇ ਲੋਕਤੰਤਰ ਦੇਸ਼ ਹੁੰਦਿਆਂ ਹੋਇਆਂ ਵੀ ਅਸੀਂ ਆਪਣੇ ਹੱਕਾਂ ਦੀ ਗੱਲ ਨਹੀਂ ਇੱਥੇ ਕਰ ਸਕਦੇ ਸੋ ਭਾਈ ਸਾਹਿਬ ਤੁਸੀਂ ਕੀ ਲੱਗਦਾ ਤੁਹਾਨੂੰ ਜਿਵੇਂ ਆਪਣੀ ਹੀ ਕੌਮ ਦੇ ਵਿੱਚ ਆਪਣੇ ਵਿੱਚ ਸੱਚ ਦੇ ਬੋਲਣ ਹੱਕ ਸੱਚ ਦੀ ਲੜਾਈ ਬੋਲਣ ਵਾਲੇ ਵੀ ਬਹੁਤ ਨੇ ਗਰਦਾਰ ਵੀ ਬਹੁਤ ਨੇ ਇਹਦੇ ਬਾਰੇ जे ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਲਈਏ ਤਾਂ ਉਦੋਂ ਵੀ ਵਿੱਚ ਆਪਣੇ ਜਿਹੜੇ ਗਦਾਰ ਪੈਦਾ ਹੋਏ ਤਾਂ ਸਿੱਖ ਰਾਜ ਚਲਾ ਗਿਆ ਸੋ ਇਹ ਸਿਸਟਮ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਪਰ ਅਸੀਂ ਮੈਂ ਇਹ ਬੇਨਤੀ ਕਰਦਾ ਵੀ ਸਾਨੂੰ ਬਾਣੀ ਤੇ ਬਾਣੇ ਨਾਲ ਜੁੜਨਾ ਪੈਣਾ ਆਪਣੇ ਇਤਿਹਾਸ ਨਾਲ ਜੁੜਨਾ ਪੈਣਾ ਜਦੋਂ ਅਸੀਂ ਬਾਣੀ ਨੂੰ ਵਿਚਾਰਾਂਗੇ ਉਸ ਤੇ ਪਹਿਰਾ ਦੇਵਾਂਗੇ ਤਾਂ ਸਾਡੀ ਜਮੀਰ ਅੰਦਰੋਂ ਜਿਹੜੀ ਆ ਉਹ ਜਾਗੇਗੀ ਆਵਾਜ਼ ਬੁਲੰਦ ਕਰੇਗੀ ਕਿ ਹਮੇਸ਼ਾ ਅਸੀਂ ਜਿਹੜੇ ਗੁਰੂ ਦੇਉ ਦਵਾਂਗੇ ਸਾਡੀ कौम ਚ ਸਾਡੀ ਤਰਾਸ਼ ਦੀ ਇਹੋ ਹੀ ਆ ਵੀ ਅਸੀਂ ਗੁਰੂ ਗ੍ਰੰਥ बाणी तो ਦੀ तो बहुत दूर ਤੋਂ ਬਹੁਤ ਦੂਰ ਆ ਜਦੋਂ उपर ਇਹਨਾਂ लीडर ਉੱਪਰ ने ਲੀਡਰ ਵੀ ने ਸਾਡੇ ਸੰਸਥਾਵਾਂ ਨੇ नेक ਜਿੱਦਣ ਬਿਲਕੁਲ ਨੇਕ अपनी कौम ਨਾਲ ख्याल ਆਪਣੀ ਕੌਮ ਦਾ ਖਿਆਲ ਕਰਨਾ ਸ਼ੁਰੂ ਕੀਤਾ ਮੇਰੇ ਖਿਆਲ ਨਾਲ ਉਸ ਤੋਂ ਬਾਅਦ ਸਾਡੀ ਕੌਮ ਨੂੰ ਕੋਈ ਘਾਟਾ इस करके ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਬਾਣੀ ਪੜ੍ਹਨੀ ਚਾਹੀਦੀ विचारनी चाहिए अपने ਇਤਿਹਾਸ ਨਾਲ जुड़ना चाहिए ਅਜਦੀਪ ਸਿੱਧੂ ਵੀਰ ਨੇ ਪੜ੍ਹਾਈ ਲਿਖਾਈ ਕੀਤੀ ਵੈਲ ਐਜੂਕੇਟਿਡ ਸੀ ਉਹ ਔਰ ਪੜ੍ਹਾਈ ਲਿਖਾਈ ਕਰਨ ਤੋਂ ਬਾਅਦ ਉਹਨਾਂ ਇਤਿਹਾਸ ਪੜ੍ਹਿਆ ਵਾਚਿਆ ਤੇ ਅੱਜ ਇਸ ਬਲੰਦੀ ਤੇ ਮੈਂ ਕਹਿੰਦਾ ਕਿ ਪਹੁੰਚਿਆ ਕਿ ਲੱਖਾਂ ਦੀ ਤਦਾਦ ਚ ਅੱਜ ਲੋਕੀ ਆਪਣਾ ਦੁੱਖ ਦਰਦ ਲੈ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਔਰ ਰੋ ਰਹੇ ਨੇ ਅੰਦਰੋਂ ਅੰਦਰੀ ਔਰ ਇਹ ਜਿਹੜਾ ਘਾਟਾ ਵਾ ਸਿੱਖ ਜਗਤ तो ਐਸਨ ਸਾਡੇ ਨਾਲ ਗੁਰਦਾਸਪੁਰ ਤੋਂ ਸੰਗਤ ਆਈਆਂ ਨੇ ਸੋ ਤੁਹਾਡੀ ਹੋਰ ਵੀ ਵੀਰਾਂ ਨਾਲ ਗੱਲ